ਆਰੇ ਮਾਤਾ ਜਾਈਓ ਕੋਈ ਇਸੇ ਕਰਕੇ ਨਾ ਹੁਣ ਆਪਾਂ ਦੇ ਗੁਪਤ ਪੈਲੇ ਖੇਡ ਤੇ ਗੁਰੂ ਸਾਹਿਬ ਦੇ ਚਰਨਾ ਚ ਆਪਾਂ ਆ ਬੇਨਤੀ ਹੈ ਸਾਰਿਆਂ ਦੇ ਚਰਨਾ ਦੇਖੋ ਇੱਥੇ ਕੋਈ ਲੀਡਰ ਨਹੀਂ ਪਹਿਲਾਂ ਤੇ ਗੱਲ ਧਿਆਨ ਚੋ ਦਿਮਾਗ ਚੋਂ ਕੱਢ ਆਪਾਂ ਸਾਰੇ ਮੈਂ ਕਿਹਾ ਸੀ ਵੀ ਕੋਈ ਪਰਵਾਹੇ ਕਰਕੇ ਨਹੀਂ ਆਉਣਾ ਕਿਸੇ ਲਈ ਆਪਾਂ ਕਾਦੇ ਵਾਸਤੇ ਆਏ ਆ ਆਪਣੇ कौम ਵਾਸਤੇ ਆਪਣੇ पंथ वास्ते, अपनी ਜੁਝਾਰੂ सोच ਨੂੰ ਕਾਇਮ ਰੱਖਣ ਵਾਸਤੇ ਤੇ ਉਸ ਬਚਨ ਤੇ ਪਹਿਰਾ ਦੇਣ ਵਾਸਤੇ ਜਿਹੜੇ ਸਾਡੇ ਪਿਓ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਨੇ ਕਹੇ ਸੀ ਕਿ ਜਿਸ ਦਿਨ ਹਰਿਮੰਦਰ ਸਾਹਿਬ ਤੇ ਆਰਮੀ ਚੜ੍ਹੇਗੀ ਸਮਝ ਲਓ ਕਿਸੀ ਖਾਲਸਾਤਾਨ ਛਬਦ ਜਿੰਦਾਬਾਦ ਕਹਿ ਸਕਦੇ ਆ ਕਿਉਂ ਕਿ ਅਸੀਂ ਉਸ ਪੰਥ ਦੇ ਕੌਮ ਉਹ ਪਿਛੇ ਰਹਿ ਜਾਂਦੀ ਹੈ ਸਾਡਾ ਪੰਥ ਹੈ ਅਸੀਂ ਉਸ ਪੰਥ ਦੇ ਰਾਹੀ ਆ ਅਸੀਂ ਉਸ ਪਾਤਸ਼ਾਹ ਦੇ ਬੱਚੇ ਆ ਅਸੀਂ ਦਾਵਾ ਕਰਦੇ ਆ ਕਿਉਂਕਿ ਸਾਡੇ ਘੋੜੇ ਦਰਿਆ ਖੈਬਰ तो ਐਸਐਸਪੀ ਸਾਹਿਬ ਨਾਲੋਂ ਪਹਿਕੋ ਗੱਲ ਕਹੀ ਸੀ ਉਹ ਕਹਿੰਦੇ ਵੀ ਮੈਂ ਨਹੀਂ ਨਿਕਲ ਦਿੰਦਾ ਇਹੀ ਵਚਨ ਕੀਤਾ ਸੀ ਉਹਨਾਂ ਨੇ ਵੀ ਮੈਂ ਨਹੀਂ ਨਿਕਲ ਲੈਂਦਾ ਤੇ ਅਸੀਂ ਵੀ ਇੱਕੋ ਗੱਲ ਕਹੀ ਸੀ ਵੀ ਜੇ ਤੁਸੀਂ ਨਹੀਂ ਨਿਕਲ ਦਿੰਦੇ ਤੇ ਸਾਡਾ ਵੀ ਤੁਹਾਡੇ ਨਾਲ ਵਾਦਾ ਹੈ ਵੀ ਸਾਡਾ ਕੋਈ ਵੀ ਸਿੰਘ ਤੁਹਾਨੂੰ ਰੋਡ ਤੇ ਤੁਰਿਆ ਨਹੀਂ ਮਿਲੇਗਾ ਬੈਠੇ ਅਸੀਂ ਆਪਾਂ ਜਿੱਥੇ ਮਰਜੀ ਇੱਕ ਜਗ੍ਹਾ ਤੇ ਹੋਈ ਹੈ ਇੱਕ ਜਗ੍ਹਾ ਆਪਾਂ ਆਹ ਕਤਰ ਕੀਤੀ ਸੀ ਪਿਆਰੀ ਤਾਂ ਤਿਆਰੀ ਤੋਂ ਉਹਨਾਂ ਨੇ ਕਰਨੀ ਹੋਈ ਆ ਗੱਲ ਹੈ ਕਿ ਆ ਮਾਰਚ ਕੱਢਣ ਦੀ ਵੀਡੀਓ ਚੋਂ ਖਾਸ ਕਰਕੇ ਮੁਰਦਾਬਾਦ ਬੋਲਦੇ ਨੇ ਬੜੀ ਜਗ੍ਹਾ ਬੋਲਦੇ ਨੇ ਗੱਲ ਹੈ ਕਿ ਆ ਮਾਰਚ ਕੱਢਣ ਦੀ ਜੇ ਸੰਗਤ ਜੀ ਉਹਨਾਂ ਦਾ ਮਾਰਚ ਨਿਕਲਦਾ ਫਿਰ ਇੱਥੇ ਸੰਗਤ ਹੋੜੀ ਜੁਮਰ ਤੇ ਨਾਟਵਾਨ ਮੈਨੂੰ ਜਿਹੜੇ ਨਾਲ ਲੈ ਕੇ ਆਏ ਅੱਜ ਉਹ ਇੱਕੋ ਗੱਲ ਆਪਣੇ ਘਰ ਮੇਰੇ ਸਵੇਰੇ ਸਵੇਰੇ ਮੇਰੇ ਸਾਹਮਣੇ ਆਪਣੀ ਮਾਂ ਨੂੰ ਕਹਿੰਦੇ ਕਹਿੰਦੇ ਮਾਂ ਚੱਲੇ ਆ ਵਾਪਸ ਆਉਣ ਦੀ ਉਮੀਦ ਆਰੇ ਉਹਨਾਂ ਦੇ ਕਿਤੇ ਵੱਧ ਗੁੰਜਾ ਵਾਲੇ ਨੇ ਆਰਿਆ ਸਵਾਦ ਪਾਰੇ ਦੇ گاਉਂ ਜਾਪ ਆਇਆ ਨਹੀਂ ਇਤਵਾਰਾ ਜਾਣਾ ਪੈਣਾ ਕੋਈ ਨਹੀਂ ਮੋਟੇ ਛੇ ਦਿਨ ਬਾਅਦ ਨਿਕਲੇ ਗਏ ਤੇ ਖੜੇ ਨੇ ਆਪ ਐਗਰੀ ਕਰਦੇ ਆ ਖੜੇ ਨੇ ਮੈਂ ਨਹੀਂ ਕਹਿੰਦਾ ਨਹੀਂ ਖੜੇ ਉਹਨਾਂ ਦਾ ਉਹਨਾਂ ਦੇ ਉਹਨਾਂ ਦੀ ਕੌਲ ਕੀ ਸੀ ਮਾਰਚ ਕਟਣ ਦੀ मार्च कटण दी कॉल सी ना भाई कॉल की सी मार्च कटण दी मार्च कटण दी कॉल सी हां जी हां जी ਤੁਸੀਂ ਇਸ ਚੀਜ਼ ਦੀ ਰੇਟ मार्च ਕੱਟਦੇ ਨੇ ਤੇ ਫੇਰ ਆਪਾਂ ਨਹੀਂ ਵੀ ਠੀਕ ਹੈ ਆ ਵੇਂਦੀ ਜਨਰਲ ਨਾ ਇੱਥੇ ਕੋਈ ਤੰਦੀਰਾਂ ਦੇਣੀਆਂ ਨੇ ਨਾ ਕੋਈ ਇੱਥੇ ਵਿਚਾਰਾ ਵਿਚਾਰਾ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਇੱਕ ਜਗ੍ਹਾ ਇੱਥੇ ਬਚਨ ਕੀਤਾ ਸੀ ਵੀ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠਾਂਗੇ ਪ੍ਰਕਰਮਾਂ 'ਚ ਬੈਠਾਂਗੇ ਜੇ ਤੁਸੀਂ ਇੱਕ ਜਗ੍ਹਾ ਇਕੱਤਰ ਹੁੰਦੇ ਹੋ ਹੁਣ ਕੋਈ कोई इंटरव्यू करनी आया ना कोई इथे लीडर बन के आया ना कोई काम ਦਾ ਜਥੇਦਾਰ ਹੈ ਇੱਥੇ ਸਾਰੇ ਉਸ ਸੰਘਰਸ਼ ਨੂੰ ਜੋ ਸਾਡੇ ਵੱਡਿਆਂ ਨੇ ਸਾਡੀ ਝੋਲੀ ਚ ਪਾਇਆ ਉਹਨੂੰ ਕਾਇਮ ਰੱਖਣ ਵਾਸਤੇ ਉਹ ਸੋਚ ਨੂੰ ਕਾਇਮ ਰੱਖਣ ਵਾਸਤੇ ਸਾਰੇ ਇੱਥੇ ਪਹੁੰਚੇ ਨੇ ਸੋ ਮੇਰੀ ਪੱਤਰਕਾਰਾਂ ਨੂੰ ਬੇਨਤੀ ਆ ਕਿਸੇ ਨੂੰ ਤੰਗ ਨਾ ਕਰੀ ਹੱਥ ਜੋੜ ਕੇ ਬੇਨਤੀ ਤੁਹਾਡਾ ਹੱਕ ਹੈ ਤੁਸੀਂ ਖਬਰਾਂ ਲਾਣੀਆਂ ਨੇ ਆ ਬੋਲਦੇ ਪੇਰੇ ਇੱਥੇ ਬੈਠੇ ਆ ਆ ਚਲਾ ਲਓ ਤੁਹਾਨੂੰ ਕੋਈ ਨਹੀਂ ਪਰ ਕਿਸੇ ਵੀਰ ਨੇ ਕੋਈ ਇੰਟਰਵਿਊ ਨਹੀਂ ਜੇ ਕਿਸੇ ਨੇ ਕਰਨੀ ਆ ਤਾਂ ਬਾਹਰ ਜਾ ਕੇ ਕਰ ਸਕਦਾ ਅਸੀਂ ਗੁਰੂ ਦੀ ਹਜ਼ੂਰੀ ਚ ਗੁਰੂ ਦੀ ਹਜ਼ੂਰ ਦੇ ਵਿੱਚ ਇੱਥੇ ਕਿਸੇ ਪੱਤਰਕਾਰ ਨਾਲ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ ਗੱਲਬਾਤ ਜੇ ਖਬਰ ਬਣਨੀ ਸਿੰਘਲੇ ਦਾ ਘਰ ਜਾ ਕੇ ਉਦੋਂ ਆਰਡੀਐਸ ਵੜਿਆ ਗਿਆ ਦੀਗਾ ਸਿੰਘਲੇ ਤੋਂ ਆਰਡੀਐਸ ਵੜਿਆ ਗਿਆ ਦੀਗਾ ਸਿਕਿਉਰਿਟੀ ਲਈ ਵਰਦਾ ਯਾਰ ਹੋਣੀ ਸਾਡਾ ਨਾ ਵੀਰੇ ਇੰਟਰਨੈਟ ਇੱਕ ਆ ਜਾਓ ਜੀ ਮੀਟਿੰਗ